ਸਤਿ ਸ਼੍ਰੀ ਅਕਾਲ ਜੀ ਜੀ ਪ੍ਰਿੰਟਮਾਰਕ ਪ੍ਰਿੰਟਮਾਰਕ ਜੀ ਤਸ਼ਵੀਰ ਪ੍ਰਿੰਟ ਮੇ ਕੋਤਲੋਂ ਜੀ ਤੇ ਸਾਨੂੰ ਸਰਗੋਬ ਸਿੰਘ ਸਾਹਿਬ ਨੇ ਦੱਸਿਆ ਸੀ ਕਿਹਨੇ ਮੈਨੂੰ ਸਾਹ ਬਹੁਤ ਚੜਦਾ ਸੀ ਕਿੰਨਾ ਸਾਹ ਚੜਦਾ ਸੀ ਕਾਫੀ ਤੁਰ ਕੇ 6 6 ਵਜੇ ਅਸੀਂ ਪੀਰ ਚੜਾਈ ਚੜਦੇ ਕਿਦਾਂ ਦਰਦਿਆਂ ਵੀ ਜਾਨਵਰੀ ਖੰਮ ਕਰੇ ਜਾਂ ਕੁਛ ਵੀ ਕਿੰਨੇ ਕਦਮ ਤੁਰ ਕੇ ਸਵਾ ਚੜ ਜਾਂਦਾ ਸੀਗਾ ਮੈਂ 5 ਮਿੰਟ ਵੀ ਨਹੀਂ ਚੱਲ ਸਕਦਾ 5 ਮਿੰਟ ਨਹੀਂ ਚੱਲ ਸਕਦਾ ਠੀਕ ਹੈ ਤੇ ਫਿਰ ਤੁਸੀਂ ਇੱਥੇ ਇਲਾਜ ਕਰਾਇਆ ਇਸ ਵਾਰ ਤੁਹਾਨੂੰ ਕੀ ਲੱਗਾ ਹੁਣ ਮੈਂ ਤਕਰੀਬਨ 2 ਕਿਲੋਮੀਟਰ ਤੋਂ ਜ਼ਿਆਦਾ ਚੱਲ ਸਕਦਾ ਹਾਂ। ਹਾਂ ਬੇਟਾ ਦੱਸੇ ਸੀ ਵੀ ਅਸੀਂ ਤਾਂ ਮਾਤਾ ਦੇ ਜਾ ਕੇ ਆਏ ਆਂ। ਮਾਤਾ ਦੇ ਵੀ ਤਾਂ ਜਿਹੜਾ ਅਦਰਸ ਸੀ ਚੰਦਪੁਰ ਮੈਨੂੰ। ਚੰਦਪੁਰ ਨਹੀਂ ਤੁਸੀਂ ਹਾਂਜੀ ਉੱਥੇ ਹੀ ਰੁਕ ਜਾਂਦੇ ਸੀਗੇ। ਇਹ ਰੁਕ ਜਾਂਦੇ ਸੀ ਮੈਂ ਤਾਂ ਅਸਲ ਤੁਸੀਂ ਵੀ ਤੁਸੀਂ ਜੋ ਮੂੰਹ ਤੋਂ ਬੋਲ ਰਹੇ ਹੋ ਉਹ ਤਾਂ ਹੈ ਹੀ ਹੈ ਤੁਹਾਡੀਆਂ ਅੱਖਾਂ ਵੀ ਦੱਸ ਰਹੀਆਂ ਵੀ ਤੁਸੀਂ ਠੀਕ ਹੋ ਗਏ ਇਹ ਤੁਹਾਡੀਆਂ ਅੱਖਾਂ ਵੀ ਬੋਲ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਰੀਜ਼ਾਂ ਲਈ ਕੋਈ ਸੰਦੇਸ਼ ਹੋਰ ਮਰੀਜ਼ਾਂ ਕਹਿਣਾ ਚਾਹਣਾ ਆਪਣਾ ਸੀਵੀਆ ਮੈਡੀਕਲ ਸੈਂਟਰ ਦੇ ਵਿੱਚ ਜਾਓ ਤੇ ਆਪਣਾ ਇਲਾਜ ਕਰਾਓ ਬਹੁਤ ਬਹੁਤ ਧੰਨਵਾਦੀ